ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹੱਲਾ ਹੇਲਾ ਜੀਵਾਂ ਤੇਰੇ ਨਾਏ ਮਨ ਆਨੰਦ ਹੈ ਜੀਓ ਸਾਚੋ ਸਾਚਾ ਨਾਮ ਗੁਣ ਗੋਬਿੰਦ ਹੈ ਜੀਓ ਜੀਵਾਂ ਤੇਰਾ ਨਾਈ ਮਨ ਆਨੰਦ ਹੈ ਜੀਓ ਸਾਚੋ ਸਾਚ ਨਾਉ ਗੁਣ ਗੋਬਿੰਦ ਹੈ ਜੀਓ गोर ज्ञान अपारा सृजन हारा जैन सिरजी तिन गोई परवाना आया हुक्म पठाया ਘੇਰ ਨਾ ਸਕੈ ਕੋਈ ਆਪੇ ਕਰ ਬੇਖੈ ਸਿਰ ਸਿਰ ਲੇਖੈ ਆਪੇ ਸੁਰਤ ਬੁਝਾਈ ਨਾਨਕ ਸਾਹਿਬ ਅਗਮ ਅਗੋਚਰ ਜੀਵਾ ਸਚੀ ਨਾਈ ਤੁਮ ਸਾਰ ਅਵਰ ਨਾ ਕੋਈ ਆਇਆ ਆਸੀ ਜੀਉ ਹੋਕਮੀ ਹੋਏ ਨਬੇੜ ਪਰਮ ਚੁਕਾਏ ਸੀ ਜੀਓ गोर परम चुकाए अकथक हाय सच महै साच, साच समान आप उपाय आप समाए ਹੁਕਮੇ ਹੁਕਮ ਪਛਾਨ ਸਚੀ ਬੜਾਈ ਗੋਰ ਤੇ ਪਾਈ ਤੂੰ ਮਨ ਅੰਤ ਸਖਾਈ नानक साहिब अवर नान दूज नाम तेरे वड आई तू सच्चा सृजनहार ਅਲਖ ਸਰੰਦਿਆ ਜੀਉ ਏਕ ਸਾਹਿਬ ਦੋਏ ਰਾਹ ਬਾਦ ਬਧੰਦਿਆ ਜੀਉ ਦੋਏ ਰਾਹ ਚਲਾਈ ਹੁਕਮ ਸਵਾਈ ਜਾਨਮ ਮੁਵਾ ਸੰਸਾਰਾ ਨਾਮ ਬਿਨਾ ਨਾਹੀ ਕੋ ਬੇਲੀ ਬੇਖਲਾਦੀ ਸਿਰ ਭਾਰਾਂ ਹੁਕਮੀ ਆਇਆ ਹੁਕਮ ਨਾ ਬੂਜੈ ਹੁਕਮ ਸਵਾਰਣ ਹਾਰਾਂ ਨਾਨਕ साहिब शब्द संजापें साचा सृजनहारा भगत सोह है दरबार ਸ਼ਬਦ ਸੁਹਾਇ ਜੀਓ ਬੋਲਹਿ ਅੰਮ੍ਰਿਤ ਬਾਣ ਰਸਨ ਰਸਾਇ ਜੀਓ ਰਸਨ ਰਸਾਈ ਨਾਮ ਤੇ ਸਾਈ ਗੁਰ ਕੈ ਸ਼ਬਦ ਬਿ ਕਾਣੇ ਪਾਰਸ ਪਰਸੈ ਪਾਰਸ ਹੋਏ ਜਾ ਤੀਰ ਮਨ ਭਾਣੇ ਅਮਰਾ ਪਾਦ ਪਾਇਆ ਆਪ ਗਵਾਇਆ ਵੇਰਲਾ ਗਿਆਨ ਵਿਚਾਰੀ नानक भगत सोहन दर साचे साचे के बापारी भूख प्यासो आथ क्यों ਦਾਰ ਜਾਏ ਸਾ ਜੀਓ ਸਤ ਗੁਰ ਪੂਛੋ ਜਾਏ ਨਾਮ ਧਿਆਏ ਸਾ ਜੀਓ ਸਾਚ ਨਾਮ ਧਿਆਈ ਸਾਚ ਚਵਾਈ ਗੁਰਮੁਖ ਸਾਚ ਪਛਾਣ ਦੀਨ ਨਾਥ ਦਇਾਲ ਨਿਰੰਜਨ आनंदिन नाम बखान कारणी कार ਧੁਰ ਹੋ ਫੁਰਮਾਈ ਆਪ ਮੁਵਾ ਮਨ ਮਾਰੀ ਨਾਨਕ ਨਾਮ ਮਹਾਰਸ ਮੀਠਾ ਤ੍ਰਿਸਨਾ ਨਾਮ ਨਿਵਾਰੀ ਕਰਨੀ ਕਾਰ ਧੁਰ ਹੋ ਫੁਰਮਾਈ ਆ ਪਉ ਮੋਵਾ ਮਨ ਮਾਰੀ ਨਾਨਕ ਨਾਮ ਮਹਾਰਸ ਮੀਠਾ ਤਰੀ ਨਾਮ ਨਿਵਾਰੀ ਵਾਹਿ ਗੁਰੂ ਜੀ ਕਾ ਖਾਲਸਾ वाहे गुरु जी की फति तनासरी महला पहला जीवा तेरे नाए मन आनंद है जियो साचो साचा नाओ गुण गोविंद है जियो